पेश ਕੀਤੀ ਜਾ है कि ਕਿ ने ਨੇ ਮੰਦਰ ਦੇ ਉੱਤੇ ਹਮਲਾ ਕੀਤਾ ਕਿਸੇ एक ਇੱਕ ਵੀ ने ਨੇ ਮੰਦਰ हमला ਹਮਲਾ ਨਹੀਂ सारी ਸਾਰੀ ਗੱਲਾਂ ਝੂਠ ਨੇ ਇਹ ਨਾ ਹੀ ਸਿੱਖ ਕਰ ਸਕਦੇ ਨੇ ਜਿਹੜੀ ਮੰਦਰ ਦੇ ਨਾਲ ਦੀ ਬਿਲਡਿੰਗ ਸੀ ने ਸਿੱਖਾਂ ਦੇ ਉੱਤੇ ਪੱਥਰ ਵੱਜੇ ਨੇ ਉੱਥੋਂ ਹੀ ਸਿੱਖ ਇੱਕ ਸਿੱਖ ਨੌਜਵਾਨ ਤੇ ਗੋਲੀ ਚੱਲੀ ਹੈ ਉਹ ਪੱਟ ਚ ਲੱਗੀ ਹੈ ਸਿੱਖ ਨੌਜਵਾਨ ਦੇ ਮੈਂ ਫੇਰ ਦੱਸਦੇ ਆ ਸਿੱਖ ਨੌਜਵਾਨ ਦੇ ਮੰਦਰ ਦੀ ਇਸ ਕਰਕੇ ਅਸੀਂ ਇੱਥੇ ਕੱਤਰ ਤੋਂ ਆਏ ਆ ਕੁਝ মিডিਆ ਵਾਲੇ ਖਬਰ ਚਲਾ ਰਹੇ ਨੇ ਮੈਂ ਹੁਣੇ ਦੇਖ ਰਿਹਾ ਸੀ ਕਿ ਮੰਦਰ ਦੇ ਉੱਤੇ ਸਿੱਖਾਂ ਨੇ ਹਮਲਾ ਕਰਿਆ ਕਿਸੇ ਨੇ ਵੀ ਮੰਦਰ ਤੇ ਹਮਲਾ ਨਹੀਂ ਕੀਤਾ ਸਿਰਫ ਜਿਹੜੀ ਨਾਲ ਦੀ ਜਿਹੜੀ ਬਿਲਡਿੰਗ ਹੈ ਮੰਦਰ ਦੀ ਉੱਥੋਂ ਸਿੱਖਾਂ ਦੇ ਉੱਤੇ ਪੱਥਰ ਆਏ ਨੇ ਉੱਥੋਂ ਕੁਝ ਸਿੱਖਾਂ ਨੂੰ ਜਵਾਬ ਦੇਣਾ ਪਿਆ ਪਰ ਮੰਦਰ ਵਾਲੀ ਕੋਈ ਗੱਲ ਵਿੱਚ ਨਹੀਂ ਹੈਗੀ ਦੂਜੀ ਗੱਲ ਇੱਥੇ ਅਸੀਂ ਪ੍ਰਸ਼ਾਸਨ ਨੂੰ ਟਾਈਮ ਦਿੱਤਾ ਕਿ ਜਿਹੜੇ जिन्ना ने सिखਾਂ ਦੇ ਗੋਲੀ ਚਲਾਈ ਹੈ ਉਹਨਾਂ ਤੇ जल्द ਜਲਦ ਤੋਂ ਜਲਦ ਕੇਸ ਦਰਜ ਇੱਥੇ ਅਸੀਂ ਸਮੂਹ ਜਥੇਬੰਦੀਆਂ ਉੱਠਾਂਗੇ ਨਹੀਂ ਤਾਂ ਜਦੋਂ ਤੱਕ ਦੋਸ਼ੀ ਫੜੇ ਨਹੀਂ ਜਾਂਦੇ ਪੱਕੇ ਤੌਰ ਤੇ ਫੁਹਾਰਾ ਚੌਕ ਜਾਂ ਪਟਿਆਲਾ ਚ ਕਿਸੇ ਹੋਰ ਟੁਕ ਵੀ ਥਾਂ ਦੇ ਉੱਤੇ ਪੱਕੇ ਤੌਰ ਤੇ ਸਿੱਖਾਂ ਦਾ ਮੋਰਚਾ ਲੱਗੂਗਾ ਇਹਨਾਂ ਖੋਤੀ ਲੋਕਾਂ ਦੇ ਖਿਲਾਫ ਤਾਂ ਕਿ ਇਹ ਫੇਰ 4 ਦਿਨ ਬਾਅਦ ਇਹ ਨਾ ਹੋਵੇ ਫੇਰ ਕੋਈ ਬੇਨਤੀ ਹੈ ਅਸੀਂ ਸਾਰੇ ਨਾਲ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਹੈ ਕੋਈ ਇੱਥੇ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਗੱਲ ਕਰਨੀ ਜਿਹੜੇ ਲੋਕ ਸਾਡੇ ਵਿੱਚ ਫੁੱਟ ਘੁਆਰੇ ਨੇ ਸਿਰਫ ਉਹਨਾਂ ਲੋਕਾਂ ਨੂੰ ਅਸੀਂ ਜਵਾਬ ਦੇਣਾ ਬੋਲੇ ਸੋਨਹਾ ਜੀ ਆਇਆਂ ਨੂੰ ਤੁਹਾਨੂੰ ਜਾਣਕਾਰੀ ਮਿਲ ਰਹੀ ਹੈ ਉਹਦੇ पर ਜਿਵੇਂ भी ਅੱਗੇ ਅਸੀਂ ਵੀ ਆਪਣੀ ਸਾਡੀ ਇੱਕ ਟੀਮ ਹੈ ਬਾਬਾ ਬਖਸ਼ੀ ਸਿੰਘ ਹੋਰ और ਵਕੀਲ ਉਹਦੀ ਨਾਲ-ਨਾਲ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਗੋਲੀ ਕਿੱਥੇ ਪੁਲਿਸ ਨੇ ਤਾਂ ਨਹੀਂ ਚਲਾਈ ਪਰ ਜਿਹੜੀ ਸਾਨੂੰ ਮੁੱਢਲੀ ਜਾਣਕਾਰੀ ਮਿਲ ਰਹੀ ਹੈ ਉਹ ਇਹੀ ਹੈ ਕਿ ਜਿਹੜੀ Hindu ਜੱਥੇਬੰਦੀਆਂ ਦੇ ਬੰਦੇ ਸੀਗੇ ਮੰਦਿਰ ਦੇ ਨਾਲ ਦੀ ਬਿਲਡਿੰਗ 'ਚ ਉੱਥੋਂ ਉਹਨਾਂ ਨੇ ਗੋਲੀ ਮਾਰੀ ਹੈ ਕੁਝ ਚੈਨਲਾਂ ਨੇ ਚਲਾਇਆ ਕਿ ਨਿਹੰਗ ਸਿੰਘ ਨੇ ਐਸਐਚਓ ਦਾ ਗੁੱਟ ਵੱਢਤਾ ਹਾਲਾਂਕਿ ਐਸਐਸਪੀ ਨੇ ਕਿਹਾ ਇਹੋ ਜਿਹਾ ਕੁਝ ਨਹੀਂ ਹੋਇਆ ਇਹਦੇ ਉਹ ਗੱਲ ਉਹ ਕਰ ਰਹੇ ਨੇ ਕਿ ਜਿਹੜੇ ਪਹਿਲਾਂ ਵਿਹੰਗ ਸਿੰਘ ਨੇ ਗੁੱਟ ਵੱਢਿਆ ਸੀਗਾ ਉਹਦੀ ਵਿੱਚ ਗੱਲ ਕਰ ਰਹੇ ਸੀ ਕਿ ਤੁਸੀਂ ਪਹਿਲਾਂ ਗੁੱਟ ਵੱਢ ਤਿੰਨ ਸਾਲ ਪੁਰਾਣੀ ਪੁਲਿਸ ਮੁਲਾਜ਼ਮ ਆਪੇ ਚ ਗੱਲਬਾਤ ਕਰ ਰਹੀ ਸੀ ਉਹ ਇਸ ਗੱਲ ਨਾਲ ਉਹਦਾ ਕੋਈ ਮਤਲਬ ਨਹੀਂ ਹੈ ਸਭ ਤੋਂ ਪਹਿਲਾਂ ਸ਼ਾਂਤਮਈ ਤਰੀਕੇ ਨਾਲ ਸਾਡਾ ਇੱਕ ਜਥਾ ਉਤੋਂ ਲੰਘ ਕੇ ਆ ਰਿਹਾ ਸੀ ਇਹਨਾਂ ਨੇ ਉੱਤੋਂ ਪੱਧਰਵਾਜੀ ਕੀਤੀ ਆ ਕਿਰਪਾਨਾਂ ਮਾਰੀਆਂ ਉਸ ਸਮੇਂ ਐਸਐਸਪੀ ਸਰਦਾਰ ਨਾਨਕ ਸਿੰਘ ਉੱਥੇ ਮੌਜੂਦ ਸੀਗਾ ਜਦੋਂ ਗੁਰਚੇਤ ਸਿੰਘ ਭਾਣੇ ਦੀ ਬਾਹ ਤੇ ਕਿਰਪਾਨ ਵੱਜੀ ਆ ਅੰਦਰੋਂ 32 ਬੋਰ ਦੇ ਪਿਸਟਲ ਦੇ ਨਾਲ ਸੰਸੀਪੀ ਪਿਸਟਲ ਦੇ ਨਾਲ ਗੋਲੀ ਵੱਜੀ ਆ ਜੀ ਇੱਥੇ ਗੋਲੀ ਵੱਜੀ ਆ ਇੱਕ ਲੱਤ 'ਚ ਛਰਲਾ ਵੱਜਿਆ ਦੋ ਗੋਲੀਆਂ ਵੱਜੀਆਂ ਨੇ ਦੋ ਬੰਦਾ ਦਾਗਲ ਆ ਤੇ ਜਿੰਨਾ ਚਿਰ ਉਸ ਉਹਨਾਂ ਬੰਦਿਆਂ ਦੇ ਪਰਚਾ ਨਹੀਂ ਰਜਿਸਟਰਡ ਹੁੰਦਾ ਉਹਨਾਂ ਜਿਹੜੇ ਧਰਨਾ ਜਾਰੀ ਰੂਗਾ ਔਰ ਤੁਹਾਡੇ ਮਾਦੀਮ ਨਹੀਂ ਅਸੀਂ ਇਹ ਗੱਲ ਪੂਰੀ ਕੌਮ ਨੂੰ ਪੂਰੀ ਹਿੰਦੂ ਕੌਮ ਨੂੰ ਵੀ ਦੱਸਣਾ ਚਾਹੁੰਦੇ ਆ ਅਸੀਂ ਜਿੰਨਾ ਸਾਡੀ ਕੌਮ ਦੀ ਉਮਰ ਹੋ ਗਈ ਆ ਇਸ ਉਮਰ ਦੇ ਵਿੱਚ ਅੱਜ ਤੱਕ ਕਦੀ ਵੀ ਕਿਸੇ ਨੇ ਕਿਸੇ ਵੀ ਧਾਮ ਦੇ ਉੱਤੇ ਹਮਲਾ ਨਹੀਂ ਕੀਤਾ ਤੇ ਅੱਜ ਵੀ ਇਹ ਗੱਲ ਨਹੀਂ ਵਾਪਰੀ ਇਹਨਾਂ ਦੇ ਬੰਦਿਆਂ ਉਸ ਚੀਜ਼ ਨੂੰ ਨਾ ਅਸੀਂ ਕੰਟਰੋਲ ਕਰ ਸਕਿਆ ਨਾ ਪ੍ਰਸ਼ਾਸਨ ਕੰਟਰੋਲ ਕਰ ਸਕਿਆ ਉਦੋਂ ਬੇ ਕੰਟਰੋਲ ਹੋਈ ਆ ਗੱਲ ਜਦੋਂ ਇਹਨਾਂ ਨੇ ਕਿਰਪਾਨਾਂ ਲੈ ਕੇ ਸਾਡੇ 5 ਬੰਦੇ ਉੱਤੇ ਹਮਲਾ ਕੀਤਾ ਅਸੀਂ ਸ਼ਾਂਤਮਈ ਤਰੀਕੇ ਨਾਲ ਜਿਹੜਾ ਨੀਲਾ ਪੌਣ ਚਾਹੁੰਗਾ ਉੱਤੇ ਸਿਮਰਨ ਕਰ ਰਹੇ ਸੀ ਜਦੋਂ ਸਾਨੂੰ ਮੈਸੇਜ ਮਿਲਿਆ ਪੁਲਿਸ ਟੀਮ ਸਾਡੇ ਨਾਲ ਜਦੋਂ ਅਸੀਂ ਪਹੁੰਚੇ ਆ ਫਿਰ ਉੱਥੇ ਸਿਚੁਏਸ਼ਨ ਅਨ ਕੰਟਰੋਲ ਹੋਈ ਆ ਜੇਰ ਅੰਦਰੋਂ ਗੋਲੀ ਚੱਲੀ ਆ ਪੁਲਿਸ ਸਾਡੀ ਇੰਨੇ ਬੰਦਿਆਂ ਤੇ ਜਿਨ੍ਹਾਂ ਨੇ ਕਾਲ ਕੀਤੀ ਸੀ ਉਹ ਇਹ ਦੋਛੀ ਨੇ ਸਭ ਤੋਂ ਵੱਡੇ ਜਿਨ੍ਹਾਂ ਨੇ ਕਾਲ ਕੀਤੀ ਸੀ ਤੇ ਪ੍ਰਸ਼ਾਸਨ ਦੀ ਨਲੈਕੀ ਤੇ ਸਰਕਾਰ ਦੀ ਨਲੈਕੀ ਇਹ ਆ ਕਿ ਪਹਿਲਾਂ ਕਦੀ ਵੀ ਇਹ ਉਹਨਾਂ ਨੂੰ ਕੋਈ ਹੱਥ ਨਹੀਂ ਪਾਉਂਦੇ ਤਾਂ ਇਹ ਸਾਨੂੰ ਦਿਨ ਦੇਖਣ ਨੂੰ ਮਿਲਦੇ ਨੇ ਇਹ ਸਾਰੀ ਜਿਹੜੀ ਸਿਚੁਏਸ਼ਨ ਆ ਉਹ ਇਸ ਕਰਕੇ ਅਨਕੰਟਰੋਲ ਹੋਈ ਆ ਕਿ ਅਸੀਂ ਪਹਿਲਾਂ ਸਾਰੀਆਂ ਜਦੇ ਬੰਦੀਆਂ ਐਸਐਸਪੀ ਸਾਹਿਬ ਨੂੰ ਮਿਲੀਆਂ ਐਸਪੀ ਐਕਸ਼ਨ ਕਰਨਗੇ ਤੇ ਰਿਐਕਸ਼ਨ ਹੋਊਗਾ ਹੋਊਗਾ ਹੀ ਹੋਊਗਾ ਇਹਨੂੰ ਕੋਈ ਨਹੀਂ ਰੋਕ ਸਕਦਾ ਮਿਹਰਬਾਨੀ ਚਾਉਂਦੇ ਸਾਥੀ ਆਕਰਮ ਬੱਚਾ ਨਹੀਂ ਹੁੰਦਾ ਤੁਸੀਂ ਮੋਰਚਾ ਲਾਉ ਬਿਲਕੁਲ ਬਿਲਕੁਲ ਲੱਗੂਗਾ ਜੀ 100 110% ਇੱਥੇ बिल्कुल डटे ਰਵਾਂਗੇ एक होर मीडिया ਵੱਲੋਂ ਗੱਲ ਚਲਾਈ ਜਾ ਰਹੀ है ਕਿ ਇੱਥੇ हिंदू के ते सिखा ਦੀ ਭਾਈਚਾਰਕ ਸਾਂਝ ਨੂੰ ਖਤਰਾ ਪੈਦਾ ਹੋ ਗਿਆ ਦੇਖੋ ਜੀ ਜਿੱਥੇ ਸਿੱਖ ਬੈਠੇ ਨੇ ਉੱਥੇ ਇਦਾਂ ਦਾ ਕਿਤੇ ਵੀ ਖਤਰਾ ਨਹੀਂ ਪੈਦਾ ਹੁੰਦਾ ਉਹ ਵੱਖਰੀ ਗੱਲ ਹੈ ਹਿੰਦੂ ਲੋਕਾਂ ਦੀ ਗਿਣਤੀ 'ਚੋਂ ਇੱਕ 2% ਲੋਕ ਨੇ ਜਿਹੜੇ ਇਹੋ ਜਿਹਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਇਹਨਾਂ ਤੇ ਕਾ ਕੇ ਅੱਪਾ ਪੰਜਾਬ ਨੂੰ ਇੱਕ ਸਰਬੱਤ ਦੇ ਭਲੇ ਵਾਲਾ ਪੰਜਾਬ ਹੈ ਜਿਹੜਾ ਗੁਰੂਆਂ ਨੇ ਸਾਨੂੰ ਸਿਧਾਂਤ ਦਿੱਤਾ ਉਹ ਬਣਾ ਸਕੀਏ ਭਾਈ ਸਾਹਿਬ ਕੋਈ ਥਾਂ ਨਿਰਧਾਰਿਤ ਕੀਤੀ ਹੈ ਤੁਸੀਂ ਮੋਰਚੇ ਲਈ ਅਜੇ ਫਿਲਹਾਲ ਇਹ ਆ ਕਿ ਹੋਰ ਵੀ ਸੰਗਤ ਇੱਥੇ ਆਉਗੀ ਅਜੇ ਅਸੀਂ ਹੋਰ ਆਕੂ ਆਉਣਗੇ ਸਾਡੀ ਇੱਥੇ ਮੀਟਿੰਗ ਹੋਊਗੀ ਪਹਿਲਾਂ ਪਰਚਾ ਰਜਿਸਟਰਡ ਹੋ ਜਾ ਜੀ ਉਹਨਾਂ ਚਿਰ ਮੋਰਚਾ ਇੱਥੇ ਰਹੂਗਾ ਮੈਂ ਤੁਹਾਡੇ ਦੇ ਰੇ ਵਿੱਚ ਸੰਗਤ ਨੂੰ ਅਪੀਲ ਕਰਨਾ ਕਿ ਤੋਂ ਸਿੰਘ ਭੁੱਖੇ ਨੂੰ ਗੋਲੀਆਂ ਲੱਗੀਆਂ ਨੇ ਉਹ ਦੋ ਬੰਦੇ ਨੇ ਬਾਕੀ ਜਿਹੜੇ ਸਿੰਘ ਨੇ ਉਹਨਾਂ ਨੂੰ ਕਰਪਾਣਾ ਅਰੈਸਟ ਵੀ ਹੋਏ ਆ ਜੀ ਕੁਝ ਨਹੀਂ ਕੋਈ ਪਰ ਸੈਨਗੋ ਨੂੰ ਰਿਹਾ ਕੀਤਾ ਜਾਵੇ ਤੇ ਬਾਕੀ ਜਿਹੜੀ ਹੁਣ ਪ੍ਰਸ਼ਾਸਨ ਦੇ ਨਾਲ ਸਾਡੀ ਮੀਟਿੰਗ ਹੈਗੀ ਐ ਤੇ ਉਸ ਤੋਂ ਬਾਅਦ ਸਿੰਘ ਅਸੀਂ ਚੱਲੇ ਆ ਜੀ ਜਿਹੜਾ ਸਾਡਾ ਸਿੰਘ ਜ਼ਖਮੀ ਹੋਇਆ ਉੱਥੇ ਜਾ ਕੇ ਬਿਆਨ ਲੈ ਕੇ ਪਰਚਾ ਕੋਈ ਕਮੇਟੀ ਬਣੀ ਐ ਜੀ ਤੁਹਾਡੀ ਗੱਲਬਾਤ ਕਰਨ 5 ਮੈਂਬਰ ਦੀ ਕਮੇਟੀ ਪਰ 2 ਮੈਂਬਰ ਦੀ ਕਮੇਟੀ ਹੈ ਜਿਹੜੀ ਹੁਣ ਪੁਲਿਸ ਦੇ ਨਾਲ ਜਾ ਕੇ ਪਰਚੇ ਵਾਸਤੇ ਜਿਹੜੇ ਸਿੰਘਾਂ ਦੇ ਗੋਲੀਆਂ ਲੱਗੀਆਂ ਆ ਉਹਦੀ ਜਿਹੜੀ ਸਾਡੀ ਕਮੇਟੀ ਹੈ ਉਹ ਪੂਰੀ ਤਰ੍ਹਾਂ ਪੈਰਵਾਈ ਕਰ ਰਹੀ ਹੈ ਮਿੰਟ-ਮਿੰਟ ਬਾਅਦ ਉੱਥੇ ਡਾਕਟਰਾਂ ਨੂੰ ਵੀ ਅਸੀਂ ਫੋਨ ਕਰ ਰਹੇ ਆ ਤਾਂ ਕਿ ਉਹਨਾਂ ਦਾ ਚੰਗਾ ਇਲਾਜ ਕਰਾਇਆ ਜਾਵੇ ਤੇ ਸਿੱਖ ਸੰਗਤ ਨੂੰ ਵੀ ਅਪੀਲ ਕਰਦੇ ਆ ਕਿ ਜਿੰਨੀ ਵੀ ਸਿੱਖ ਸੰਗਤ ਇੱਥੇ ਫੁਹਾਰਾ ਚੌਂਕ ਦੇ ਵਿੱਚ ਇਕੱਤਰਤ